ਹਲਚਲ ਨੇ ਵੈਲਕਮ ਆ ਤੁਹਾਡਾ ਆਵਦੇ ਚੈਨਲ ਦੇ ਵਿੱਚ ਜਿਹਦਾ ਨਾਮ ਹੈ ਮਾਲਵਾ ਬੈਲਟ ਜ਼ੋਨ ਦੇ ਵਿੱਚ ਤੇ ਥਮ ਮਿਲਦੋ ਤੁਸੀਂ ਵੇਖ ਲਿਆ ਹਣਾ ਮੇਰੇ ਦੋਸਤੋ ਅੱਜ ਆ ਮੇਰੀ ਭੈਣ ਦਾ ਵਿਆਹ ਮਤਲਬ ਕੈਨੇਡਾ ਵਾਲੀ ਭੈਣ ਦਾ ਵਿਆਹ ਤੇ ਅੱਜ ਜਿਹੜਾ ਫੰਕਸ਼ਨ ਆ ਜਾਗੋ ਦਾ ਫੰਕਸ਼ਨ ਆ ਆਈ ਹੋਪ ਤੁਸੀਂ ਸਾਰੇ ਵੀਡੀਓ ਨੂੰ ਪੂਰਾ ਇੰਜੋਏ ਕਰੋਗੇ 100% ਇੰਜੋਏ ਕਰੋਗੇ ਤੇ ਜੇ ਵੀਡੀਓ ਵਧੀਆ ਲੱਗੂਗੀ ਤਾਂ ਤੇ ਜਿਆਦਾ ਤੁਹਾਡਾ ਟਾਈਮ ਨਹੀਂ ਲੈਂਦਾ ਆਜੋ ਵਿੱਕੋ ਫੰਕਸ਼ਨ ਤਿਆਰ ਹੋ ਗਿਆ ਵਾ ਤੇ ਮੇਰਾ ਆ ਵਾ 골ਡਨ ਕਲਰ ਦਾ ਕੁੜਤਾ ਤੇ ਨਾਲ ਜੁੱਤੀ ਤੇ ਪੈਨੋ ਨਹੀਂ ਆਉਂਦੇ ਪਿਆ ਤੇ ਹਰਮਨ ਹੋਣੀ ਤੇ ਜਿਨ੍ਹਾਂ ਨੂੰ ਪੁਰਾਣੇ ਬਲੌਗ ਵਿੱਚ ਉਹਨਾਂ ਨੂੰ ਤਾਂ ਪਤਾ ਹਰਮਨ ਮੇਰੀ ਸਿਸਟਰ ਆ ਰੀਅਲ ਸਿਸਟਰ ਆ ਤੇ ਜਿੰਨੀ ਮੈਰिज ਹੋ ਮਾਮਾ ਜੀ ਦੀ ਲੜਕੀ ਆ ਤੇ ਭਾਜੀ ਨੇ ਵਾਲ ਸੈੱਟ ਕਰਾਉਣੇ ਆਉਂਦੇ ਆ ਤੇ ਵਾਲ ਸੈੱਟ ਕਰਾ ਕੇ ਤੇ ਫਿਰ ਨਾਲ ਦੀ ਨਾਲ ਆਪਾਂ ਚੱਲਦੇ ਆਂ ਔਰ ਦੱਸੋ ਵਧੀਆ ਵਧੀਆ ਓਏ ਕਿਵੇਂ ਆ ਬਿਕ ਹੈਲੋ ਹੈਲੋ ਕਰਦੇ ਆ ਆਪਾਂ ਜਲਪਿਆ ਕਰੋ ਫੋਨ ਆਈ ਜਾਂਦੇ ਆ ਗਾਲਾਂ ਪਈ ਜਾਂਦੇ ਆ ਮੈਨੂੰ ਤਾਂ ਕੁਛ ਖਾਸ ਹੀ ਗਾਲਾਂ ਜਿਆਦਾ ਪਈਆਂ ਵਾ ਤੇ ਹੈਲੋ ਕਰਦੇ ਹੋ ਹੈਲੋ ਕਰਦੇ ਹੈਲੋ ਹੈਲੋ ਤੇ ਚਲੋ ਹੁਣ ਆਪਾਂ ਸਿੱਧਾ ਘਰੇ ਜਾ ਕੇ ਮਿਲਦੇ ਹਾਂ ਇੱਥੇ ਕਰਕੇ ਦੋਸਤੋ ਕੁਛੇ ਨਾ ਹੋ ਆਹਾ ਪਨੀਰ ਵਾਲੇ ਪਕੌੜੇ ਤੁਸੀਂ ਵੀ ਤੇ ਜੇ ਤੁਹਾਡਾ ਦਿਲ ਕਰੇ ਤਾਂ ਜਰੂਰ ਜਦੋਂ ਵੀ ਵੀਡੀਓ ਵੇਖਦੇ ਹੋ ਮਾਰਕੀਟ ਤੇ ਲੈ ਕੇ ਆਓ ਤੇ ਖਾ ਲੋ ਹਾਂ। ਐਂ ਭਰਾ ਕਹਿੰਦਾ ਇਹਨੂੰ ਇੱਧਰ ਕਰਦੇ ਹੋ ਇਹਦਾ ਜਿੱਤ ਕਰੀ ਜਾਂਦਾ ਵੇਲਾ ਲਾਲਾ ਕੁਛ ਨਹੀਂ ਹੁੰਦਾ। ਐ ਕਿਵੇਂ ਉਹ ਇੱਧਰ ਨੂੰ ਕਮਾਈ ਜਾਂਦਾ ਇੱਧਰ ਨੂੰ ਕਮਾਈ ਜਾਂਦਾ। ਕਿਨਾਰਾ ਲਾਇਨਾ ਚਾਰ ਕਿਨਾਰਾ ਕਿਸੇ ਨੇ ਲਾਇਆ ਚਿੱਲਾ ਹੀ ਤੇਰੇ ਵੈਲੀਆ ਤੇ ਮੁਨਰ ਪਈਆ ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਵੀਰਾ ਬਣ ਕੇ ਪਾਰੇ ਪਾਰੇ ਪਾਰੇ ਨਹੀਂ ਪਰਸੀ ਖੜਨ ਗਿਆ ਸੀ ਖਟ ਕੇ ਲਿਆਂਦੀ ਲੋਹੀ ਨਹੀਂ ਕਿਸਦੇ ਵੜ ਵੜੀਏ ਤੇ ਤੋ 12ਵੀਂ ਪਾਸ ਨਾ ਹੋਈ ਉਹ ਪਿੰਡਾਂ ਵਿੱਚੋਂ ਪਿੰਡ ਸੁਨਿੰਦਾ ਪਾਸੇ ਟਾਪ ਸ੍ਰੀਨਦੀ ਪਰਲੇ ਪਾਸੇ ਟੋਪਾ ਵੀ ਉੱਥੋਂ ਦਾ ਇੱਕ ਸਾਹ ਸ੍ਰੀਨਦਾ ਬੱਲੇ ਓਏ ਉੱਥੋਂ ਦਾ ਇੱਕ ਸਾਹ ਸ੍ਰੀਨਦਾ ਜਿਹਨੀ ਬੜੀ ਸੀ ਸੋਪਾ ਵੀ ਤੇਰਾ ਪਤਲਾ ਜਿਆ ਪਿੰਡਾਂ ਵਿੱਚੋਂ ਪਿੰਡ ਸ੍ਰੀਨਦਾ ਪਿੰਡ ਸ੍ਰੀਨਦਾ ਮਾੜੀ ਵੀ ਉੱਥੋਂ ਆ ਕੁੜੀਆਂ ਸ੍ਰੀਨਦੀਆਂ ਇੱਕ ਪਤਲੀ ਕੁਹਾੜੀ ਪਤਰੀ ਦਾ ਵਿਆਹ ਹੋ ਗਿਆ ਮੋਟੀ ਰਹੀ ਲੈ ਜਣ ਦੀ ਪਿਆਰੀ ਆ ਪੇਲੇ ਫੋਲੋ ਦੱਬ ਕੇ ਕੇ ਕਰੋ ਹਨਾ ਮੁਗੀ ਕਹਨੇ ਆਹੋ ਤੇ ਚਲੋ ਆਪਾਂ ਕਰਦੇ ਆ ਇੰਜੋਏ ਉਸ ਤੋਂ ਬਾਅਦ ਤੁਹਾਡੇ ਨਾਲ ਮਿਲਦੇ ਆ ਗੱਲਾਂ ਬਾਤਾਂ ਕਰਦੇ ਆ ਫਿਰ ਆਪਾਂ ਡਾਂਸ ਦੇਖਦੇ ਆ ਮਤਲਬ ਤੇ ਫਿਰ ਆਪਾਂ ਤੁਹਾਨੂੰ ਮਿਲਦੇ ਆ ਵੇ ਨੂੰ ਕੈਟਾ ਖਾਲ ਇਧਰ ਨੂੰ ਐ ਕਰ ਲੈ ਵੀ ਲੈ ਕਹਿੰਦਾ ਮੁੰਡਿਆ ਦੀ ਪੂਰੀ ਦਸਤਾਰ ਲੈ ਹੈ ਆ ਕੈਟਾ ਕਿੱਥੋਂ ਪਾਇਆ ਵਾ ਕੈਟਾ ਕਿੱਥੋਂ ਪਾਇਆ ਮੋਗੇ ਤੋਂ ਲਿਆ ਮੋਗੇ ਤੋਂ ਲਿਆ ਇਹ ਉਹਨਾਂ ਦਾ ਬੇਟਾ ਨਹੀਂਗਾ ਤੇਰੇ ਫਾਦਰ ਸਾਹਿਬ ਦਾ ਕੀ ਨਾਮ ਆ ਰਾਜੂ ਦਾ ਮੁੰਡਾ ਠੀਕ ਆ ਇਹ ਉਦੋਂ ਆਪਾਂ ਫਾਦਰ ਨੂੰ ਤਾਂ ਜਾਣਦੇ ਆ ਹੋਰ पूरी पूरी चढ़ाई है ते अच्छा ए मेरी गल सुन मोगे तो ले की सोच के ले आई भी मैं कैंठा पौणा वा हां भी मैं पौणा दा ठीक है चल वदिया ਹੰਜੀ ਮਿੱਤਰੋ ਤੁਸੀਂ ਇਸ ਟਾਈਮ सारी এনਜਾਇਰਮੈਂਟ ਵੇਖ ਲਈ ਹੋਣੀ ਹੈ ਤੇ ਬਹੁਤ ਜ਼ਿਆਦਾ ਫਨ ਕਰ ਰਹੇ ਆ ਤੇ ਤੁਸੀਂ ਵੀ ਆਈ ਹੋਪ ਮੈਂ ਜਿੰਨੀ ਕੁ ਮਿਹਨਤ ਕਰਕੇ ਵੀਡੀਓ ਬਣਾ ਸਕਦਾ ਤੇ ਆਈ ਹੋਪ ਤੁਸੀਂ ਵੀ ਇੰਜੋਏ ਕੀਤਾ ਹੋਣਾ ਤਾਂ ਜੇ ਇੰਜੋਏ ਕੀਤਾ ਤਾਂ ਪਲੀਜ਼ ਮੇਰੇ ਰਿਕੁਐਸਟ ਆ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਤੇ ਹੁਣ ਪਿਆਨੂਣਿਆਂ ਦੀ ਵੇਟ ਕਰੀ ਜਨਾ ਮੈਂ ਭੈਣ ਤੇ ਭਾਜੀ ਆਉਂਦੇ ਆ ਤੇ ਫਿਰ ਆਪਾਂ ਕਰਾਈ ਚੱਲਦੇ ਆ ਉਸ ਤੋਂ ਬਾਅਦ ਆਪਾਂ ਜਾਣਾ ਸ਼੍ਰੀ ਮਕਸਰ ਸਾਹਿਬ ਤੇ ਸਵੇਰੇ ਜਰੂਰ ਆਪਾਂ ਬਰਾਤ ਆ ਤੇ ਉਹਦੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰੂੰਗਾ ਤੇ ਜਰੂਰ ਵੀਡੀਓ ਵੇਖਣੀ ਆ ਤੇ ਚੈਨਲ ਨੂੰ